ਦੁਕਾਨ ਦਾ ਪਤਾ ਕੀਆ ਕਿਸੇ ਬਹੁਤ ਵੱਡੀ ਪਾਵਰ ਨੂੰ ਹਰ ਇੱਕ ਬੰਦੇ ਦੇ ਸਮਝਣ ਦਾ ਹਰ ਬੰਦਾ ਨਹੀਂ ਸਮਝ ਸਕਦਾ ਜਿਨ੍ਹਾਂ ਸਮਝ ਲਿਆ ਸੀ ਉਹ ਤੁਰੇ ਸੀ ਔਰ ਦੂਜੀ ਗੱਲ ਇਹ ਰਾਹ ਜਿਹੜਾ ਨਾ ਕਹਿੰਦੇ ਵਿਖੜੇ ਨੇ ਆਉਂਦੀਆਂ ਮੁਸ਼ਕਿਲਾਂ ਪਹਾੜ ਜਿਹੀਆਂ ਬੋਲੇ ਸੁਣ ਲੋਹੇ ਦੇ ਚਣੇ ਹਨ ਚਬਾ ਇਹ ਚਿੱਠੇ ਦੀਪ ਸਿੱਧੂ ਨੇ ਚਿੱਠੇ बहुत ਆ ਉਹ ਬਹੁਤ ਵੱਡੀ ਰੂਹ ਸੀ ਔਰ ਅੱਜ ਵੀ ਇੱਕੋ ਹੀ ਅਪੀਲ ਸਾਡਾ ਕਿਸੇ ਧਰਮ ਨਾਲ ਵੈਰ ਨਹੀਂ ਇਹ ਵੀ ਉਹਨੇ ਉਹਨੇ ਸਾਡੇ ਵੀਰ ਨੇ ਕਦੇ ਇਹ ਨਹੀਂ ਕਿਹਾ ਵੀ ਉਹ ਫਲਾਣਾ ਧਰਮ ਇਹਦਾ ਸਾਰੇ ਹੀ ਚੰਗੇ दुनिया ਸ਼ੋਹਰਤ ਪਾਉਣ वास्ते ਦੁਨੀਆ ਸ਼ੋਹਰਤ ਪਾਉਣ ਵਾਸਤੇ ਬਹੁਤ ਕੁਝ ਕਰਦੀ ਆ ਪਰ ਸ਼ੋਹਰਤ ਛੱਡ ਕੇ ਪੰਥ ਲਈ ਤੁਰਿਆ ਤੇ ਆ ਦੇਖ ਲਾ ਫਿਰ ਅੱਜ ਪੰਥਰੇ ਤੇ ਪੰਜਾਬ ਨੇ ਉਹਨੂੰ ਕਿੱਦਾਂ ਵੱਡਾ ਮਾਣ ਦਿੱਤਾ ਵੇਖੋ ਇਹ ਚਰਬੀ ਤੇ ਲਹੂ ਪਿਆ ਜਿਹੜੇ ਦੀਵੇ ਲਹੂ ਤੇ ਚਰਬੀ ਦੇ ਬਣਦੇ ਨਾ ਉਹ ਨਹੀਂ ਬੁੱਝਦੇ ਉਹ ਨਾ ਅਗਲਿਆਂ ਦੀਵਿਆਂ ਨੂੰ ਬੁਝਣ ਦੇ ਲਹੂ ਤੇ ਚਰਬੀ ਦੇ ਦੇਖੋ زندہ باد سی زندہ باد ہے تے زندہ باد رہنا دیکھو ایک گل کہہ گو دیکھو جیڑی گل نا کڑے سندرھب وچ کہی ہے او سਵੇਰੇ او او او بھی پر ساڈے ساتھی گراں ہیں ਇੱਕ ਕੈਸਾ ਸਮਾਂ आया ਆਇਆ ਸੀ ਕਲਗੀ ਧਰਜੀ ਵੀ ਕੰਡਿਆਂ ਦੇ ਉੱਤੇ ਪੁੱਤਰਾਂ ਨੂੰ ਕੁਰਬਾਨ ਕਰਕੇ ਲਾਂ ਕਿਤੇ ਉਹਦੇ ਸੇਕ ਤੇ ਪੈ ਸੀ ਉਹਦੀ ਜ਼ਿੰਦਗੀ 'ਚ ਜੋ ਵੀ ਆਇਆ ਨਾ ਉਹ ਬਸ ਸਿਰੇ ਦਾ ਹੀ ਆਇਆ ਸਿਰਾਂ ਬਤਨ ਦੀ ਲੈਂ ਵਿੱਚ ਆਇਆ ਸਿਰਾਂ ਤੇ ਜਦੋਂ ਉਹ ਨਿਸ਼ਾਨ ਜਿਹੜੇ ਗੁਰੂ ਘਰਾਂ ਝੂਲਦੇ ਸੀ ਪਕਲੇ-ਕਲੇ ਦੇ ਕੰਦੇ ਤੇ ਚਲਾ ਗਿਆ ਸੀਸ ਤੇ ਚਲਾ ਗਿਆ